ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਜੀ ਆਪਾਂ ਵੀਡੀਓ ਆਪਣੇ ਫਾਰਮ ਤੇ ਬਣਾਵਾਂਗੇ ਤੇ ਆਪਾਂ ਸਬਜ਼ੀ ਲਈ ਹੋਈ ਆਪਣੇ ਫਾਰਮ ਤੇ ਤੇ ਥੋੜੀ ਜਿਹੀ ਜਗਾ है ਹੋਈ ਆ ਸਾਰੀ ਸਬਜ਼ੀ ਜਿਹੜੀ ਆਰਗੈਨਿਕ ਹੈ ਬਿਨਾਂ ਰੇ ਸਪਰੇਅ ਵਾਲੀ ਹੈ ਤੇ ਇਹ ਵੀ ਬਹੁਤ ਜ਼ਰੂਰੀ ਹੈ ਜਿਹੜਾ ਖਾਣ ਪੀਣ ਆਪਾਂ ਆਪ ਦਾ ਚੰਗਾ ਜਿਹੜਾ ਸਿਹਤ ਵਾਸਤੇ ਵਧੀਆ ਹੋਵੇ ਉਹਨਾਂ ਅੱਜ ਤੁਹਾਨੂੰ ਦੁਕਾਣ ਨੇ ਆ ਸਾਉਜੀ ਦੇ ਨਾਲ-ਨਾਲ ਇਹ ਵੀਡੀਓ ਬਣਾਵਾਗੇ ਤੇ ਜਾਣਕਾਰੀ ਨਾਲ ਦੀ ਨਾਲ ਹੀ ਦੇਵਾਂਗੇ ਜੋ ਵੀ ਆਪਾਂ ਵੀ ਸਬਜੀ ਲਈ ਹੋਈ ਆ ਜਾਂ ਕੀ ਕੀ ਉਹਦੀਆਂ ਆਪਾਂ ਨੇ ਰੱਖਿਆ ਵੀ मेथी लाई हुई है इथे गोभी लाई सी कुछ ਆਪਾਂ तोड़ ली ਤੇ ਦਵਾਰੇ ਉਹਦੇ ਪਿੱਛੇ ਦਵਾਰੇ ਹੋਰ गोभी ਲਾਤੀ ਇਧਰੋਂ ਕਰਦੇ ਆਂ ਸ਼ੁਰੂਆਤ ਇਹ ਸਾਰੀ ਸਬਜੀ ਆ ਨਾ ਜਿੰਨੀ ਵੀ ਸਬਜੀ ਆਪਣੀ सारी ਆਰਗੈਨਿਕ ਐ ਬਿਨਾ ਰੇ ਸਪਰੇ ਵਾਲੀ ਇਹਦੇ ਵਿੱਚ ਰੂੜੀ ਦੀ ਰੇ ਤੇ ਮੁਰਗਿਆਂ ਦੀ ਰੇ ਹੀ ਪਾਉਣੇ ਆ ਵਧੀਆ ਹੋ ਗਈ ਸਰੋਂ ਵੀ ਪੂਰੀ ਜਿਆਦੇ ਸਾਰੀ ਨਿਕਲਿਆ ਲਗਭਗ ਛੋਲੇ ਵੀ ਜਿਹੇ ਹੋਇਆ ਪਰਲੇ ਪਾਸੇ ਛੋਲੂਆ ਛੋਲੂਆ ਵੀ ਨਿਕਲਿਆ ਲਗਭਗ ਸਾਰਾ ਇਹ ਕਾਗੇ ਦੇ ਥੱਲੇ ਆਪਾਂ ਨੇ ਚੱਪਣ ਕੱਦੂ ਤੇ ਕੱਦੂ भी ਬੱਲਾਂ ਜਿੰਨੀਆਂ ਵੀ ਗਰਮੀ ਦੀਆਂ ਜਿਹੜੀਆਂ ਦਾਲਾਂ ਸਬਜ਼ੀਆਂ ਨੇ ਸਬਜ਼ੀਆਂ ਨੇ ਸੌਰੀ ਉਹ ਸਾਰੀਆਂ ਕਾਗੇ ਥਲੇ सारी ਸਬਜ਼ੀਆਂ ਸਾਰੀਆਂ ਬੱਲਾਂ ਵਧੀਆ ਹੋਣ ਲੱਗ ਗਈਆਂ ਵਿੱਚ ਨਿਕਲੀਆਂ ਪਈਆਂ ਨੇ ਦੇਖੋ ਸਮ ਦਿਖਾਉਣੇ ਆ ਸੂਰਜ ਚੜਦਾ ਹੈ ਉਦੋਂ ਤਾਂ ਖੋਲ ਦਿੰਦੇ ਇਹਨਾਂ ਨੂੰ ਸਾਰੀਆਂ ਬੱਲਾਂ ਹੀ ਨਿਕਲਿਆ ਆਈਆਂ ਚੰਗੀਆਂ ਲਗਭਗ ਸਾਰੀਆਂ ਹੀ ਇਧਰ ਗੰਨਾ ਆ ਗਿਆ ਤੇ ਗੰਡੇ ਆਪ ਵੀ ਫੱਕਾ ਆਪ ਤਿਆਰ ਮਰੇ ਡੈਡੀ ਕਰਦੇ ਨੇ ਮਿਹਨਤ ਸਾਰਾ ਦਿਨ ਉਹ ਵਹੀਤ ਕਰ ਰਹੇ ਆ ਖੁਦ ਤਿਆਰ ਕਰਦੇ ਨੇ ਆਪ ਹੀ ਸਾਰੇ ਬੀ ਵਗੈਰਾ ਜੋ ਵੀ ਹੈ ਤਿਆਰ ਕਰਦੇ ਜਿੰਨਾ ਦੇਸੀ ਢੰਗ ਨਾਲ ਹੋ ਸਕਦਾ ਹੈ ਉਨਾਂ ਹੀ ਕੰਮ ਕਰਦੇ ਆ ਬੈਂਕ ਨਹੀਂ ਕਰਦੀ ਦੇਸੀ ਜਮਾ ਦੇ ਪੱਟ ਤੇ ਬੂਟੇ ਥੋੜੀਆਂ ਹੀ ਰੱਖੀਆਂ ਨੇ ਉਹ ਸੁੱਕ ਗਈਆਂ ਸੀ ਮਿਰਚਾਂ ਜਿਹੜੀਆਂ ਹੁਣ ਦੁਬਾਰੇ ਲਾਈਆਂ ਨੇ ਜਿਹੜੇ ਆਪਣੇ ਸਰਦੀਆਂ ਆ ਮੌਸਮ ਚ ਹੁੰਦੇ ਨੇ ਜਿਹੜੀਆਂ ਮਿਰਚਾਂ ਉਹ ਲਾਈਆਂ ਨੇ ਆਹ ਛਟੀਆਂ ਦੇ ਉੱਤੇ मटर ਚੜਾਈਆਂ ਸੀ ਆਪਣੀ ਇਹਦੀਆਂ ਮਟਰਾਂ ਦੀਆਂ ਜਿਹੜੇ ਮਟਰ ਬਹੁਤ ਵਧੀਆ ਹੋਏ ਰੋਜ਼ ਸਬਜ਼ੀ ਵਾਸਤੇ ਮਟਰ ਇੱਥੋਂ ਹੀ ਜਾਂਦੇ ਇਹ ਤਣੀਆਂ ਤਣੀਆਂ ਦਾ ਬੀ ਵੀ ਨਾਲ ਦੀ ਨਾਲ ਰੱਖ ਲਿਆ ਤਿਆਰ ਕਰਿਆ ਹਰ ਚੀਜ਼ ਜੋ ਵੀ लाजमी ਬੀਜਦੇ ਆ थोड़ा ਬੀ संभाल के भी अगले ਬਹੁਤਾ ਸੰਭਾਲ ਕੇ ਵੀ ਅਗਲੇ ਅਗਲੇ ਸਾਲ ਕੰਮ ਆਵੇ ਤੇ ਬੀ ਸਾਰੇ ਜਿੰਨੇ ਵੀ ਹੋ ਸਕਿਆ ਆਪਾਂ ਨੇ ਆਰਗੈਨਿਕ ਹੀ ਖਰੀਦ ਲਏ ਆ ਕਿਸੇ ਤੋਂ ਗੰਡੇ लाए ਹੋਏ ने भी ਤੇ ਪੱਤ ਗੋਭੀ ਆ ਗਈ ਇਹ ਗੰਡੇ ਹੋ लसन भी हुई ਹੋਈ ਪਈ ਆ ਵਧੀਆ ਇੱਥੋਂ ਹੁਣ रोज ਰੋਜ਼ ਪੱਟਦੇ ਆ ਜਿਹੜੇ ਹੁਣ आ ਆ ਰਹੇ ਨੇ ਇਹਨੂੰ ਮਤਲਬ ਕਿ ਉਹ ਕਰਕੇ ਆਪਣੇ ਕੋਲੇ ਹਜੇ ਥੱਕ ਪਈ ਆ ਥੋੜੀ ਜੀ ਹੋਰ ਜਦੋਂ ਇਹ ਪੱਟ ਲੈ ਸਾਰੇ ਗੰਡੇ ਉਦੋਂ ਆਪਾਂ ਇੱਥੇ ਦੁਬਾਰੇ ਲਾ ਦੇਾਂਗੇ ਹੁਣ ਬਸ ਥੋੜੇ ਦਿਨਾਂ ਚੀ ਦੁਬਾਰੇ ਲਾ ਦੇਾਂਗੇ ਇਹ ਗੰਡੇ ਹੁਣ ਡੇਲੀ ਯੂਜ਼ ਕਰਦੇ ਆ ਜਿਹੜੇ ਆਪਾਂ ਸਬਜ਼ੀ ਅਲਿਤਾ ਨਿਆਕ ਬਰਤਨ ਨੂੰ ਵਧੀਆ ਖਾਣ ਨੂੰ ਰੋਜ਼ ਵਧੂ ਹੋ ਜਾਂਦਾ ਬੈਂਗਣੀ ਤਾਂ ਸਾਨੂੰ ਦਿਖਾਈ ਦਿੱਤੀ ਸੀ ਬੈਂਗਣੀ ਕਈ ਦਿਨਾਂ ਬਾਅਦ 10-15 ਦਿਨਾਂ ਬਾਅਦ ਵਧੀਆ ਲੈ ਜਾਂਦੀ ਆ ਦੇਸੀ ਬੈਂਗਣੀ ਬੈਂਗਣੀ ਤਾਂ ਇੰਨੇ ਕ ਬੁੱਟਿਆਂ ਨਾਲ ਹੀ ਵਧੀਆ ਸਰ ਜਾਂਦਾ ਸਮਾਂ ਦੀ ਸਸਤਾ ਜਣੀ ਖਾਂਦੇ ਘਟਾਂ ਤੇ ਆ ਬੱਲਾਂ ਸੁੱਕ ਗਏ ਇੱਥੇ ਸਬਜ਼ੀਆਂ ਦਾਲਾਂ ਸਬਜ਼ੀਆਂ गर्मी ਦੀਆਂ ਸੀਗੀਆਂ ਲਗਭਗ ਇਤੋਂ ਬੀਜ ਤਿਆਰ ਕਰਿਆ ਬਹੁਤ ਜ਼ਿਆਦੇ ਬੀ ਰੱਖ ਲਿਆ ਇਕੱਠਾ ਕਰਕੇ ਜਿਹੜੀ ਵੀ ਚੀਜ਼ ਆ ਤੋਰੀਆਂ ਕੱਦੂ ਅੱਲਾਂ ਤੇ ਸਾਰੇ ਬੀ ਆਪਾਂ ਰੱਖੇ ਹੋਏ ਆ ਸਾਰੇ ਬੀ ਆਪਾਂ ਘਰ ਦੇ ਤਿਆਰ ਕਰਕੇ ਆਦੇ ਕੋਲੇ ਸੰਭਾਲ ਕੇ ਰੱਖ ਲੇ ਵੀ ਅਗਲੇ ਸਾਲ ਕੰਮ ਆਉਣਗੇ ਜਿਹੜੇ ਤੇ ਟਮਾਟਰਾਂ ਦੇ ਵੀ हर ਚੀਜ਼ ਦਾ ਵੀ ਆਪਾਂ ਨੇ ਸੰਭਾਲ ਕੇ ਰੱਖ ਲਿਆ ਹਾਂ ਦੇਖੋ ਮੂਲੀਆਂ ਵਗੈਰਾ ਸਾਰੇ ਬੀਜ ਵਾਸਤੇ ਰੱਖਿਆ ਹੋਈਆਂ ने ਜਿਹੜੀਆਂ ਵੱਡੀਆਂ ਮੂਲੀਆਂ ਨੇ ਇਹ ਹੀ ਫਾਇਦਾ ਹੈ ਜਿਉਂਣ ਆਪਾਂ ਹਰ ਸਬਜ਼ੀ ਦਾ ਆਪਾਂ ਬੀਜ ਦਿੰਦੇ ਆ ਲਗਭਗ ਬਹੁਤ ਬੀਜ ਦਿਆ ਹਨਾ ਉਹਦੇ ਚ ਕੀ ਹੈ ਵੀ ਆਪਾਂ ਆਰਗੈਨਿਕ ਨਹੀਂ ਰੇ ਛੱਡ ਦਿੰਦੇ ਨੇ ਵਿੱਚ ਬੰਦੇ ਯੂਰੀਆ ਵਗੈਰਾ ਡੀਪੀ ਵਗੈਰਾ ਉਹਦਾ ਕੀ ਫਾਇਦਾ ਉਹ ਤਾਂ ਆਪਾਂ ਮੁੱਲ ਲੈ ਕੇ ਹੀ ਖਾ ਲਾਂਗੇ ਉਹ ਜੀ ਤਾਂ ਣਾਲੇ ਦਾ ਬੀ ਸੰਭਾਲ ਕੇ ਰੱਖੋ ਆਪ ਦਾ ਜਿਹੜਾ ਆਰਗੈਨਿਕ ਬੀ ਹੈ ਤੇ ਹੁਣ ਮੰਨ ਲਓ ਆਪਾਂ ਸਬਜੀ ਬੀਜ ਦੀਏ ਅਗਲੇ ਸਾਲ ਜਦੋਂ ਜ਼ਰੂਰਤ ਹੈ ਗਰਮੀਆਂ ਦੇ ਬੀਜ ਨੇ ਜਿਹੜੇ ਜਾਂ ਜੋ ਵੀ ਹੈ ਉਹ ਦੁਆਰੇ ਮੁੱਲ ਲਿਆ ਕੇ ਬੀਜਾਂਗੇ ਉਹ ਉਹਦਾ ਕੋਈ ਫਾਇਦਾ ਨਹੀਂ ਉਹ ਆਪਾਂ ਨੂੰ ਕੀ ਪਤਾ ਕਿਵੇਂ ਤਿਆਰ ਕੀਤਾ ਬੀਜਾਂ ਕਿ ਇਹ ਜੇ ਬੂਟੇ ਦਾ ਆਰਗੈਨਿਕ ਨਹੀਂ ਨਾ ਮਿਲਦੀ ਚੀਜ਼ ਆ ਇਹ ਇਹਦੇ ਚ ਜਿੰਨੀ ਕੋ ਹੋ ਸਕਦਾ ਆਪਾਂ ਜੈਵਿਕ ਉਸੇ ਨਾਲ ਹੀ ਆ ਦੇਖੋ ਆ ਜਿਹੜੇ ਆ ਬੂਟੇ ਨੇ ਨਾ ਅਮਰੂਦ ਵਗੈਰਾ ਇਹ ਸਾਰੇ ਇੱਕ ਇੱਕ ਸਾਲ ਤੋਂ ਵੀ ਘੱਟ ਨੇ 7-8 8-8 ਮਹੀਨਿਆਂ ਦੇ ਨੇ ਜਦੋਂ ਖਾਦ ਇਹਨਾਂ ਨੂੰ ਵੀ ਲੱਗਦੀ ਐ ਇਹਨਾਂ ਨੇ ਫਲ ਵੀ ਚੱਕ ਲਿਆ ਸਾਰੇ ਬੂਟਿਆਂ ਨੇ ਜਿੰਨੇ ਵੀ ਬੂਟੇ ਲਿਆਉਂਦੇ ਸੀ ਮੈਂ ਮਲੇਰਕੋਟਲੇ ਤੋਂ ਲੈ ਕੇ ਆਇਆ ਸੀ ਹਰ ਦਾ ਹੋ ਗਿਆ ਸੰਤਰੇ ਹੋ ਗਏ ਉਧਰ ਲੱਗੇ ਨੇ ਤੇ ਸਾਰੇ ਅਮਰੂਦ ਵਗੈਰਾ ਨੇ ਸਾਰਿਆਂ ਨੇ ਫਲ ਚੱਕ ਲਿਆ ਵਧੀਆ ਜਦੋਂ ਇਹਨਾਂ ਨੂੰ ਜੈਵਿਕ ਖਾਦ ਪੈਂਦੀ ਆ ਹੋਰ ਇਹਦੇ ਚ ਕੋਈ ਖਾਦ ਨਹੀਂ ਪਾਉਂਦੇ ਆਪਾਂ ਫਾਲਤੂ ਦੀ ਤੇ ਟਮਾਟਰ ਵਗੈਰਾ ਵੀ ਆਪਾਂ ਸਾਰੇ ਕੌਣ ਤੋੜ ਗਿਆ ਟਮਾਟਰ ਕੁੱਤੇ ਤੋੜਦੇ ਕੁੱਤੇ ਨੁਕਸਾਨ ਕਰ ਜਾਂਦੇ ਇਹਦੇ ਨਾਲ ਨਾਲ ਤਾਂ ਬੰਦਾ ਆਪਦਾ ਜਿਹੜਾ ਹੈ ਨਾ ਸਿਹਤ ਪੱਖੋਂ ਆਪਾਂ ਨੂੰ ਫਾਇਦਾ ਹੈ ਇਸ ਚੀਜ਼ ਦਾ ਨਾਲੇ ਦੋਨੇ ਹਰ ਪੱਖੋਂ ਸਿਹਤ ਦਾ ਹੀ ਫਾਇਦਾ ਕੰਮ ਕਰਦੇ ਆ ਸਰੀਰ ਚੱਲਦਾ ਰਹਿੰਦਾ ਨਾਲੇ ਬੰਦੇ ਦਾ ਮਨ ਲੱਗਿਆ ਰਹਿੰਦਾ ਇਹ ਕਿਸੇ ਕਿਸੇ ਬੰਦੇ ਦੀ ਰੁਚੀ ਹੁੰਦੀ ਹੈ ਮੈਂ ਆਖਾਂ ਮੇਰਾ ਨਹੀਂ ਹੈਗਾ ਇੰਨਾ ਧਿਆਨ ਇਸ ਚ ਮੈਂ ਕੋਲੇ ਵੀ ਹੋਵਾਂ ਮੈਨੂੰ ਫਿਰ ਵੀ ਔਖਾ ਲੱਗਦਾ ਵੀ ਇਹ ਚੀਜ਼ ਮੈਨੂੰ ਇੰਨਾ ਨਹੀਂ ਮਨ ਲੋ ਵੀ ਕੰਮ ਕਰਦਾ ਇਹ ਐਡਾ ਸ਼ੌਂਕ ਘਟ ਹੈ ਇਹ ਚੀਜ਼ ਦਾ ਮੇਰੇ ਡੈਡੀ ਨੂੰ ਜ਼ਿਆਦਾ ਉਹ ਕਰਦੇ ਆ ਉਹ ਲੱਗੇ ਹੀ ਰਹਿੰਦੇ ਨੇ ਸਵੇਰੇ ਸ਼ਾਮ ਉਹਨਾਂ ਨੇ ਮੰਨ ਲੋ ਇੱਥੇ ਆਪਣੀ ਬਾੜੀ ਚ ਕੰਮ ਕਰਨਾ ਹੀ ਕਰਨਾ ਉਹਨਾਂ ਨੇ ਤਾਂ ਉਹ ਦੇਖ ਲੋ ਸਾਰੀ ਸਬਜ਼ੀ ਆਪਦੇ ਖੁਦ ਕੋਈ ਮੰਨ ਲਓ ਹੈਲਪ ਨਹੀਂ ਕੋਈ ਦਿਹਾੜੀਆਂ ਨਹੀਂ ਕੁਝ ਨਹੀਂ ਲਾਉਂਦੇ आप ਆਪ ਤਿਆਰ ਕਰਦੇ ਆ ਸਾਰਾ ਕੋਈ ਮਦਦ ਨਹੀਂ ਕਿਸੇ ਦੀ ਸਾਰਾ ਖੁਦ ਕਰਦੇ ਨੇ ਸਾਨੂੰ ਸਬਜ਼ੀ ਨਹੀਂ ਮੁਕਣ ਦਿੱਤੀ ਦੋ ਸੀਜ਼ਨ ਹੋ ਗਏ ਪਿਛਲੀਆਂ ਗਰਮੀਆਂ ਚ ਇੰਨੇ ਕਿ ਜਿਆਦੇ ਕਦੂ ਲੱਗੇ ਸੀ ਹਰ ਰੋਜ਼ ਵੱਡਾ ਝੋਲਾ 10-10 ਕਿਲੋ ਕਦੂ ਹਰ ਰੋਜ਼ ਦੇ ਲਾ ਕੇ ਲੈ ਕੇ ਜਾਂਦੇ ਸੀ ਤੇ ਉਹ ਕਦੂਆਂ ਦੇ ਬੀ ਵੀ ਆਪਦੇ ਔਰ অর্ਗੈਨਿਕ ਸੀ ਸਾਰਾ ਉਹ ਵੀ ਜਿੰਨੇ ਏਰੀਆ ਚ ਉਧਰ ਵੀ ਹੁਣ ਉਹ ਏਰੀਆ ਵੀ ਕਵਰ ਕਰ ਲਿਆ ਸਬਜੀ ਨਾਲ ਹੁਣ ਉਹਦੇ ਚ ਵੀ ਆਪਾਂ ਰੇਵ ਵਗੈਰਾ ਪਾਤੀ ਚੰਗੀ ਮਿੱਟੀ ਕਾਲੀ ਮਿੱਟੀ ਸਟਿਆ ਕੇ ਉਹਦੇ ਚ ਰੇਵ ਵਗੈਰਾ ਪਾ ਕੇ ਹੁਣ ਉੱਥੇ ਵੀ ਆਪਾਂ ਸਬਜੀ ਸਾਰੀ ਬੀਜਿਆ ਕਰਾਂਗੇ ਆਪਣੇ ਆਪ ਦੇ ਵਾਸਤੇ ਤਿਆਰ ਕਰਨੀਆਂ ਜਿੰਨੀ ਵੀ ਚੀਜ਼ ਕਰਨੀਆਂ ਤਿਆਰ ਮੰਨ ਲਓ ਘਰ ਵਾਸਤੇ ਸਰੋਂ ਹੋ ਗਈ ਛੋਲੂਆ ਹੋ ਗਿਆ ਛੋਲੇ ਵਗੈਰਾ ਜੇ ਮੰਨ ਲਓ 40 50 ਕਿਲੋ ਵੀ ਛੋਲੇ ਹੋ ਗਏ ਆਪਦੇ ਘਰ ਦੇ ਤੇ ਉਹ ਮੁੱਕਦੇ ਨਹੀਂ ਦੇਸੀ ਚੀਜ਼ ਆਪਦੇ ਘਰ ਦੀ ਚੀਜ਼ ਤਿਆਰ ਹੋ ਜੇ ਉਹਦੇ ਵਰਗੀ ਰੀਸ ਨਹੀਂ ਹੈਗੀ ਆ ਸਾਰੇ ਕਾਗਜ਼ ਥੱਲੇ ਹੁਣ ਗਰਮੀਆਂ ਦੀਆਂ ਜਿਹੜੀਆਂ ਬੱਲਾਂ ਨੇ ਕੱਦੂ ਵਗੈਰਾ ਦੀਆਂ ਬੱਲਾਂ ਇਹਨਾਂ ਨੂੰ ਫਿਰ ਜਦੋਂ ਇਹ ਬੱਲਾਂ ਚੰਗੀ ਤਰ੍ਹਾਂ ਚੱਲ ਪਈਆਂ ਜਦੋਂ ਇਹਨਾਂ ਦਾ ਮੌਸਮ ਆ ਗਿਆ ਪਟ ਪਟ ਕੇ ਜਗਾ ਜਗਾ ਤੇ ਲਾ ਦੇਗੇ ਜਿੱਥੇ ਜਿੱਥੇ ਲੋੜ ਹੈ ਇੱਥੇ ਵੀ ਚੱਲ ਪੈਣਗੀਆਂ ਇੱਥੇ ਵੀ ਮਾੜਿਆ ਨੇ ਚੰਗੀ ਤਰ੍ਹਾਂ ਬਾੜੀ ਤਿਆਰ ਕਰੀ ਆ ਇਹਨੂੰ ਦੇਖ ਲਓ ਤੁਸੀਂ ਇਹਨੂੰ ਇੱਥੇ ਰੇ ਘੱਟ ਮਿਲਦੀ ਹੈ ਇਹ ਵੀ ਉਹਨਾਂ ਦੇ ਨਾਲ ਦੀ ਲੱਗੀ ਹੋਈ ਆ फल ਵਧੀਆ बहुत ਇਹਨੇ ਬਹੁਤ ਚੱਕਿਆਤ ਕੀ ਬਹੁਤ ਵੇਰ ਲੱਗੇ ਸੀ ਇਹਦੇ ਤੇ ਤੇ ਹੁਣ ਇਹਨੂੰ ਘੱਟ ਰੇ ਮਿਲਦੀ ਹੈ ਥੋੜੀ ਜੀ ਘੱਟ ਵਾਧਵਕਾਸ ਹੋਇਆ ਇਹਦਾ ਹੁਣ ਇਹਦੇ 'ਚ ਇਹਦੀ ਗੌਰ ਕਰਾਂਗੇ ਵੀ ਬਹੁਤ ਚੱਕਿਆ ਸੀ ਇਹਨੇ ਆ ਆਪਣਾ ਫਲ ਬਹੁਤ ਚੱਕਿਆ ਸੀ ਦੇਖੋ ਥੱਲੇ ਲਿਖੇ ਪਏ ਵੇਰ ਵੱਡੇ ਵੱਡੇ ਵੇਰ ਲੱਗਦੇ ਆ ਮੈਂ ਸੋਚਿਆ ਵੀ ਆਪਦੇ ਅੱਗੇ ਤੋਂ ਵੀਡੀਓ ਬਣਾਉਂਦਣਾ ਆਪ ਜੋ ਆਪ ਖੁਦ ਕੋਈ ਕੰਮ ਕਰ ਰਹੇ ਆ ਉਹਦੀ ਵੀਡੀਓ ਬਣਾ ਕੇ ਪਾਈਏ ਤੇ ਕੋਈ ਵਾਰੀ ਕੁਛ ਚੰਗਾ ਕਮੀ ਹੋ ਜਾਂਦਾ ਕੋਈ ਹਾਂਜੀ ਆ ਜਾ ਬੁੱਤ ਸਦਨ ਦੋਨੋਂ ਮਿਲ ਕੇ ਵੀਡੀਓ ਬਣਾਂ ਆ ਪਿਛਲੇ ਸਾਲ ਨਾ 2022 ਦੇ ਸਟਾਰਟਿੰਗ ਚ ਇਹਦੀ ਗੱਲ ਆ ਬਸ ਆਹੀ ਦਿਨਾਈਆਂ ਦੀ ਗੱਲ ਆ ਉਦੋਂ ਮੈਂ ਕਈ ਬੂਟੇ ਲੈ ਕੇ ਆਇਆ ਸੀ ਮਲੇਰਕੋਟਲੇ ਤੋਂ ਫਲਾਂ ਦੇ ਉਹਦੇ ਚੋਂ ਜ਼ਿਆਦਾਤਰ ਚੱਲ ਪਏ ਮੈਂ ਜਿੰਨੇ ਕੁ ਲੈ ਕੇ ਆਇਆ ਸੀ ਫਿਰ ਮਖਾ ਕਰੀ ਅਸੀਂ ਆਪਾਂ ਜਿੰਨੇ ਕੀ कि ਕੇ ਆਏ ਸੀ ਵੀ ਚੱਲ ਪੈਣ ਜਿੰਨੇ ਕੁ ਚੱਲੇ ਵੀ ਆਪਾਂ ਫਿਰ ਦੇਖਾਂਗੇ ਫਿਰ ਹੋਰ ਲਿਆਵਾਂਗੇ ਲਗਭਗ ਸਾਰੇ ਚੱਲ ਪਏ ਬਸ ਇੱਕ ਦੋ ਵੀ ਮੱਛੇ ਨੇ ਉਹ ਵੀ ਮੱਛਣ ਦਾ ਕਾਰਨ ਕੁਛਕ ਤਾਂ ਆਪ ਦਾ ਆਪਣਾ ਕਈ ਵਾਰੀ ਜਾ ਪਾਣੀ ਪੂਣੀ ਨਜਾਇਜ਼ ਲੱਗ ਗਿਆ ਸਬਜ਼ੀ ਕਰਕੇ ਉਹਦੇ ਕਰਕੇ ਵੀ ਹੋ ਜਾਂਦਾ ਪਰ ਬੂਟੇ ਲਗਭਗ ਸਾਰੇ ਚੱਲ ਪਏ ਹੁਣ ਜਾਂ ਨਿੰਬੂ ਦੇ ਸੰਤਰੇ ਦੇ ਹਨਾ ਤੇ ਅਮਰੂਦ ਹੋ ਗਏ ਕਾਲਾ ਅਮਰੂਦ ਇਹ ਇਹ ਕਾਲੇ ਅਮਰੂਦ ਲੱਗਣਗੇ ਤੇ ਉਹ ਆਪਣਾ ਆ ਗਿਆ ਬਦਾਮਾਂ ਦਾ ਸਾਰੇ ਹੀ ਬੂਟੇ ਵਧੀਆ ਚੱਲ ਪਏ ਉਹ ਸੁੱਕ ਜਾਂਦਾ ਆੜੂ ਜਾਂ ਫੇਰ ਚੱਲ ਪੈਂਦਾ ਸੁੱਕੇ ਜਾਂਦਾ ਫੇਰ ਚੱਲ ਪੈਂਦਾ ਪਰ ਇਹ ਚੱਲ ਭੂਗਾ ਮਾਲੀ ਕਹਿੰਦਾ ਮੱਲ भी ਆਉਂਦਾ ਹੁੰਦਾ ਕਦੇ ਕਦੇ ਉਹ ਕਹਿੰਦਾ ਚੱਲ ਪੂਗਾ ਇਹਦੇ ਬਸ ਇਹਨੂੰ ਸਹੀ ਉਹ ਆਰਗੈਨਿਕ ਰੇਜ ਹੀ ਪਾਈ ਚੱਲੋ ਇਹਦੇ ਥੱਲੇ ਤੇ ਸਾਰੀ ਸਬਜ਼ੀ ਵਧੀਆ ਕੋਈ ਨਹੀਂ ਐ ਮੇठी-ਮੁੱਠੀ ਦੋ ਸੀਜ਼ਨ ਹੋ ਗਏ ਸਬਜ਼ੀ ਕਦੇ ਮੁੱਲ ਲੈ ਕੇ ਨਹੀਂ ਦੇਖੀ ਕੋਈ ਵੀ ਚੀਜ਼ ਐ ਕਿ ਸਾਰੀ ਸਰਦੀ ਨਾਲ ਕੀ ਗਾਜਰਾਂ ਮੂਲੀਆਂ ਸਾਰਾ ਕੁਝ ਸਾਗ ਜੋ ਵੀ ਜੋ ਵੀ ਸਬਜ਼ੀ ਆ ਗੋਭੀ ਵਗੈਰਾ ਸਾਰਾ ਕੁਝ ਆਪ ਦੇ ਕੁਝ भी ਬਾਹਰੋਂ ਮੁੱਲ ਲੈਣ ਦੀ ਜ਼ਰੂਰਤ ਨਹੀਂ ਪਈ ਤੇ ਗੰਡੇ ਤਾਂ ਹੁਣ ਦੋ ਸੀਜ਼ਨ ਹੋਈ ਗੇ ਲਗਭਗ ਦੋ ਤਿੰਨ ਸੀਜ਼ਨ ਹੋ ਗਏ ਕਦੇ ਮੁੱਲ ਲੈ ਕੇ ਨਹੀਂ ਦੇਖੇ ਹੁਣ ਕਿਸ ਨੂੰ ਧਾਰ ਦੇ ਦਨੇ ਆ ਵੀ ਉਦੋਂ ਬਾਅਦ ਚ ਉਹ ਤੋਂ ਲੈ ਲੈਣੇ ਆ ਜਦੋਂ ਅਗਲੇ ਤੋਂ ਲੋਡ ਹੁੰਦੀ ਆ ਪਰ ਐਤ ਕੀ ਉਹ ਵੀ ਨਹੀਂ ਕਰਨਾ ਆਪਦੇ ਜਿਹੜੇ ਦੇਸੀ ਗੰਡੇ ਆਪਦੇ ਆਰਗੈਨਿਕ ਤਿਆਰ ਕਰੇ ਨੇ ਬਿਨਾਂ ਰੇ ਸਪਰੇਅ ਵਾਲੇ ਉਹੀ ਰੱਖਣੇ ਆ ਉਹਨਾਂ ਦਾ ਕੋਈ ਹੱਲ ਕਰਾਂਗੇ ਅਸੀਂ ਇਹ ਚੀਜ਼ ਨਾਲ ਜੁੜ ਰਹੇ ਹਾਂ ਵੀ ਵੱਧ ਵੱਧ ਆਪਦਾ ਕਰਕੇ ਖਾਈਏ ਪਰ ਹੁਣ ਇਹ ਚੀਜ਼ ਜਿਆਦਾ ਤੋਂ ਜਿਆਦਾ ਮਸੂਮ ਲੱਗੀ ਲੋਕ ਮੁੱਲ ਦੀਆਂ ਚੀਜ਼ਾਂ ਸਬਜ਼ੀਆਂ ਵੱਲ ਜਿਆਦਾ ਹੋ ਗਏ ਪਰ ਉਹ ਸਹੀ ਨਹੀਂ ਕਿਉਂਕਿ ਰੇ ਸਪਰੇ ਪਾ ਕੇ ਆਪਾਂ ਨੂੰ ਪਤਾ ਹੀ ਹੈ ਜਿਆਦਾ ਰੇਸਨ ਸਪਰੇ ਹਾਂ ਪਾ ਕੇ ਜਲਦੀ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਹੁਣ ਆਪਾਂ ਜਿਹੜੀਆਂ ਬੱਲਾਂ ਲਾਈਆਂ ਨੇ ਕਾਗਜ਼ ਥੱਲੇ ਜੇ ਤੇ ਰੇਰੂ ਪਾ ਕੇ ਲਜੂਰੀਆ ਵਗੈਰਾ ਸੱਟ ਕੇ ਦਿਨਾਂ ਚ ਖੜੀਆਂ ਹੋ ਜਾਣਗੀਆਂ ਇਹ ਪਰ ਆਪਾਂ ਪਹਿਲਾਂ ਹੀ ਲਾਤੀਆਂ ਸਮੇ ਤੋਂ ਤੇ ਇਹਨਾਂ ਦੀ ਕੇਅਰ ਕਰ ਰਹੇ ਆ ਇਹਦੇ ਚ ਜਿਹੜੀ ਜੈਵਿਕ ਖਾਦ ਹੀ ਪਾ ਰਹੇ ਆ ਵੀ ਵਧੀਆ ਤਿਆਰ ਹੋ ਜਾਣ ਜਿਆਦੇ ਲਾਈਆਂ ਨੇ ਇਸੇ ਗੱਲ ਦੇ ਮਾਰਿਆ ਨੇ ਵੀ ਵੱਧ ਤੋਂ ਵੱਧ ਹੁਣ ਆਪਾਂ ਨੂੰ ਇੰਨੀ ਜ਼ਰੂਰਤ ਥੋੜੀ ਆ ਜਿੰਨੇ ਬੂਟੇ ਲਾਤੇ ਵੀ ਇਹ ਚ ਜਿੰਨੇ ਕਿ ਚੱਲ ਪਏ ਆਪਾਂ ਨੂੰ ਉਨੇ ਹੀ ਚੰਗੇ ਆ ਜੇ 10 ਬੱਲਾਂ ਵੀ ਹੋ ਗਈਆਂ ਆਪਾਂ ਨੂੰ ਉਹ ਨਹੀਂ ਮੁਕਣੀਆਂ फिर ਖੁੱਲੇ ਤਾਂ ਇੱਧਰ ਲਾ ਦਿਆਂਗੇ ਕੰਧ ਤੇ ਚੜਾ ਦਿਆਂਗੇ ਬੱਲਾ ਸਾਰੀਆਂ ਤੁਰ ਤੁਰ ਤੱਕ ਜਿੰਨੀ ਵੀ ਸਬਜ਼ੀ ਹੋਗੀ ਓਨੀ ਚੰਗੀ ਆਪਦੇ ਵਾਸਤੇ ਤੇ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਇਹ ਜਰੂਰ ਦੱਸਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਚੰਗਾ ਲੱਗਦਾ ਹੈ ਹੌਸਲਾ ਮਿਲਦਾ ਹੈ ਜੇ ਤੁਹਾਨੂੰ ਵੀਡੀਓ ਵਧੀਆ ਤੇ ਫੇਸਬੁੱਕ ਪੇਜ ਨੂੰ ਆਪਣੇ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਿਓ YouTube ਤੇ ਵੀ ਪਾਵਾਂਗੇ YouTube ਦੇ ਚੈਨਲ ਨੂੰ भी ਸਬਸਕ੍ਰਾਈਬ ਕਰਿਓ ਹੋਰ ਵੀ ਮੁੱਦੇ ਵੀਡੀਓ ਬਣਾਇਆ ਕਰਾਂਗੇ ਆਪਾਂ ਜੋ ਵੀ ਮਿਲੂਗਾ ਨਾ ਲਵੇ ਲਾਉਣੇ ਕਿਤੇ ਵੀ ਕੋਈ ਚੰਗੀ ਚੀਜ਼ ਹੈ ਕੋਈ ਇਨਸਪਾਇਰੇਸ਼ਨ ਵਾਲੀ ਹੈ ਕੋਈ ਇਨਫੋਰਮੇਸ਼ਨ ਵਾਲੀ ਹੈ ਕੋਈ ਕੰਮ ਦੇ ਸਬੰਧ ਜਾਂ कोई ਕੋਈ ਵਖਰੀ ਮੰਨ ਲਓ ਕੋਈ ਸੇ है ਚਕਲਾਇਆ चीज़ ਚੀਜ਼ ਦੇ ਸੰਬੰਧ ਚ ਆਪ ਨੂੰ ਕਿਤੇ ਵੀ ਕੁਝ ਮਿਲੂਗਾ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਡੀਓ ਦੁਵਾਰੇ ਬੇਨਤੀ लाइक ਆ ਜੇ जरूर ਵਧੀਆ कमेंट भी करके ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਕਰਕੇ ਦੱਸਿਓ ਜੇ ਕੁਝ ਤੁਹਾਨੂੰ ਐ ਵੀ ਲੱਗਦਾ ਨਾ ਵੀ ਗਲਤ ਹੈ ਨਾ ਇਹ ਚੀਜ਼ ਸਧਾਰਨ ਦੀ ਲੋੜ ਹੈ ਫੇਰੀ ਪਤਾ ਲੱਗੂਗਾ ਆਪਦੇ ਆਪ ਤਾਂ ਪਤਾ ਵੀ ਨਹੀਂ ਲੱਗਦਾ ਵੀ ਬੰਦਾ ਕਿਵੇਂ ਕਰ ਰਿਹਾ ਤੇ